ਬਹੁਤ ਹੀ ਮਸ਼ਹੂਰ ਤੇ ਪ੍ਰਸਿੱਧ ਗਾਇਕ ਸਣ ਸਿੱਧੂ ਮੂਸੇਵਾਲਾ ਜਿਸ ਦਾ ਦਿਨ ਦਿਹਾੜੇ ਅੱਜ ਕਤਲ ਕਰ ਦਿੱਤਾ ਗਿਆ ਪੰਜਾਬ ਦੀ ਧਰਤੀ ਤੇ ਸਾਨੂੰ ਸ਼ੱਕ ਪੈਂਦਾ ਕਿਤੇ ਫਿਰ ਤੋਂ ਖੂਨੀ ਦੌਰ ਨਾ ਸ਼ੁਰੂ ਹੋ ਜਾਏ ਜਦੋਂ ਲੋਕੀ ਆਪਣੇ ਘਰਾਂ ਚੋਂ ਬਾਹਰ ਨਹੀਂ ਨਿਕਲ ਸਕਦੇ ਸਣ ਪਹਿਲੇ ਸਾਰੀਆਂ ਸਿਕਿਉਰਟੀਆਂ ਵਾਪਸ ਲਈਆਂ ਤੇ ਫਿਰ ਅਗਲੇ ਦਿਨੀ ਉਹਦਾ ਕਤਲ ਹੋ ਗਿਆ ਹਲੇ ਉਹਦੀ ਉਮਰ 26 27 ਸਾਲ ਸੀ ਨੌਜਵਾਨ ਸੀ ਹਲੇ ਆਨੰਦ ਕਾਰਜ ਵੀ ਨਹੀਂ ਹੋਇਆ ਸੀ ਪਰ ਉਸ ਦੀ ਇੱਕ ਗੱਲ ਦੇਖਣ ਵਾਲੀ ਰਹੀ ਕਿ ਜਿਵੇਂ ਲੋਕ ਜਾ ਕੇ ਗਲੈਮਰ ਦੀ ਦੁਨੀਆ ਚਲੇ ਜਾਂਦੇ ਹਨ ਤੇ ਆਪਣੇ ਕੇਸ ਕਟਵਾ ਲੈਂਦੇ ਨੇ ਉਸ ਨੌਜਵਾਨ ਨੂੰ ਆਫਰੀਨ ਹੈ ਉਸ ਨੇ ਗੁਰੂ ਦੀ ਬਖਸ਼ੀ ਹੋਈ ਦਸਤਾਰ ਨੂੰ ਨਹੀਂ ਤਿਆਗਿਆ ਤੇ ਆਪਣੇ ਨੌਜਵਾਨਾਂ ਨੂੰ ਦਸਤਾਰ ਦੀ ਪ੍ਰੇਰਣਾ ਦਿੰਦਾ ਰਿਹਾ ਉਸ ਦਾ ਇਸ ਤਰ੍ਹਾਂ ਦਿਨ ਦਿਹਾੜੇ ਕਤਲ ਹੋ ਜਾਣਾ ਅਤ ਦੁਖਦਾਈ ਗੱਲ ਹੈ ਭਾਵੇਂ ਮੈਂ ਪਹਿਲੇ মিডিਆ ਵਾਲਿਆਂ ਨੂੰ ਵੀ ਇਹ ਗੱਲ ਕਹੀ ਹੈ ਇੱਕ ਸਾਰੀ ਦੁਨੀਆ ਨੂੰ ਮੈਂ ਦੋਹਰਾਣਾ ਦੇਣਾ ਚਾਹੁੰਦਾ ਹਾਂ ਕਿ ਕਿਤੇ ਐਸਾ ਨਾ ਹੋ ਜਾਵੇ ਫਿਰ ਤੋਂ ਪੰਜਾਬ ਦਾ ਮਾਹੌਲ ਖਰਾਬ ਹੋ ਜਾਏ ਪਹਿਲੇ ਸਿਕਿਉਰਿਟੀਆਂ ਵਾਪਸ ਲਈਆਂ ਫਿਰ ਉਹ ਲਿਸਟਾਂ ਸੋਸ਼ਲ ਮੀਡੀਆ ਤੇ ਪਾ ਦਿੱਤੀਆਂ ਇੱਕ ਤਰ੍ਹਾਂ ਨਾਲ ਕ੍ਰਿਮਨਲ ਲੋਕਾਂ ਨੂੰ ਸੱਦਾ ਦਿੱਤਾ ਗਿਆ ਭਾਈ ਹੁਣ ਨੇ ਹੱਥੇ ਹੋ ਗਏ ਨੇ ਤੇ ਆ ਕੇ ਮਾਰ ਜਾਓ ਆ ਕੇ ਕਤਲ ਕਰ ਜਾਓ ਇਹ ਬਹੁਤ ਵੱਡੀ ਜ਼ਿੰਮੇਵਾਰੀ ਬਣ ਗਈ ਹੈ ਔਰ ਜਤੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਇਹ ਬਿਆਨ ਕਿ ਆਪਣੀ ਹਿਫਾਜ਼ਤ ਆਪ ਕਰੋ ਅੱਜ ਸਾਹਮਣੇ ਦਿਖਾਈ ਪੈ ਰਿਹਾ ਉਹ ਰੋਸ਼ਨ ਦਿਮਾਗ ਤੇ ਰੋਸ਼ਨ ਜ਼ਮੀਰ ਹਨ ਸ੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦਾ ਦੋ ਤਿੰਨ ਦਿਨ ਪਹਿਲੇ ਹੀ ਬਿਆਨ ਆਇਆ ਸੀ कि अपनी हिफाजत आप करना सीखो किसे ते ना चटो। मैं बिनती करना चाहदा हां तक श्री हरमंदिर जी पटना साहिब दी धरती तो कि अपनी अपनी हिफाजत आप ਕਰਨ ਦੇ ਵੀ ਪ੍ਰਬੰਧ ਕਰੋ ਔਰ ਮਹਾਰਾਜ ਜੀ ਦੇ ਚਰਨਾ ਕਮਲਾਂ ਚ ਅਰਦਾਸ ਕਰੋ ਭਵੇਂ ساری ਦੁਨੀਆ ਲਈ ਇਹ ਬੋਲ ਸੰਝੇ ਹਨ ਪਰ ਖਾਸ ਕਰਕੇ ਪੰਜਾਬ ਚ ਰਹਿਣ ਵਾਲੇ ਜਨਾ ਦੀ ਜਿਹੜੀ ਸੁਰੱਖਿਆ ਹੈ ਖਤਰੇ ਵਿੱਚ ਬਣ ਗਈ ਹੈ ਉਹ ਆਪਣੇ ਆਪਣੇ ਜ਼ਰੂਰ ਹਿਫਾਜ਼ਤ ਦਾ ਖਿਆਲ ਰੱਖਣ ਔਰ ਆਪਣੇ ਪ੍ਰਾਣਾਂ ਦੀ ਰਾਖੀ ਕਰਨ ਦੁਖੀਆਂ ਦਾ ਪਤਾ ਨਹੀਂ ਹੁੰਦਾ ਕਦੋਂ ਕੀ ਹੋ ਜਾਵੇ ਮਹਾਰਾਜ ਸੱਚੇ ਬਾਦਸ਼ਾਹੀ ਇਹੀ ਕਹਿ ਰਹੇ ਪਏ ਕਹਿੰਦੇ ਪਏ ਹਨ ਕਿ ਜਿਹੜੇ ਦੁਖੀ ਹਨ ਗੁਰੂ ਘਰ ਦੇ ਸਿਧਾਂਤ ਦੇ ਉਹਨਾਂ ਦਾ ਵਿਸ਼ਾਲ ਹਨ ਬਹੁਤ ਵੱਡਾ ਉਹਨਾਂ ਦਾ ਉਹਨਾਂ ਦੀ ਗਿਣਤੀ ਹੈ ਸ੍ਰੀ ਹਰਿ ਚੰਦ